ਅੱਜ ਸਤਿ ਸ੍ਰੀ जी ਜੀ देख रहे हो ਹੋ ਪੰਜਾਬ ਟੀਵੀ ਖਬਰ ਚੈਨਲ ਤੇ ਮੈਂ ਹਾਂ सुरेंद्र ਸਿੰਘ ਅੱਜ ਅਸੀਂ ਪਹੁੰਚੇ ਹਾਂ 12 ਦਰੀ बारा दरी दे ਦਰੀ ਦੇ ਵਿੱਚ ਜਿੱਥੇ ਤੀਆਂ ਦਾ ਤਿਹਾਰ ਚੱਲ ਰਿਹਾ ਉਸ ਦੇ ਵਿੱਚ ਤੀਆਂ ਦੇ ਵਿੱਚ ਮਟਿਆਰਾਂ ਬੱਚੇ ਜੋ ਵੀ ਆਪਣਾ ਇੰਜੋਏ ਕਰ ਰਹੇ ਤੁਸੀਂ ਦੇਖ ਸਕਦੇ ਹੋ ਤੀਆਂ जिला ਜ਼ਿਲ੍ਹਾ मेला ਮੇਲ ਮੇਲਾ ਤੀਆਂ ਦਾ ਤਿਹਾਰ ਉਹ ਉਸ ਦੇ ਦਰਮਿਆਨ ਸੋ ਇਹਨਾਂ ਸੋ ਇਧਰ ਦੀ ਤਸਵੀਰ ਵੀਰ ਨੂੰ ਕਹੂੰਗਾ ਸਹਿਯੋਗੀ ਨੂੰ ਵੀਰ ਨੂੰ ਤਸਵੀਰ ਵੀ ਦਿਖਾ ਦਿੱਤੀ ਜਾਵੇ ਸੋ ਇਧਰ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਤੀਆਂ ਦੇ ਤਿਹਾਰ ਦੇ ਵਿੱਚ ਬਜ਼ੁਰਗ ਬੱਚੇ ਮਾਤਾਵਾ ਭੈਣਾ ਸਾਰੇ ਵਿੱਚ ਸ਼ਾਮਲ ਹੈ ਉਹਨਾਂ ਦੇ ਚਿਹਰੇ ਚਿਹਰੇ ਦੇਖਣ ਵਾਲੇ ਨੇ ਇਸ ਖੁਸ਼ੀ ਦੇ ਚਿਹਰੇ ਦੇ ਵਿੱਚ ਜੋ ਚਿਹਰੇ ਖੁਸ਼ੀਆਂ ਭਰਿਆ ਮਾਹੌਲ ਤੁਸੀਂ ਦੇਖ ਸਕਦੇ ਹੋ ਤੀਆਂ ਦਾ ਤਿਹਾਰ ਆਪਾਂ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਔਰ ਤੁਹਾਡੇ ਇਹ ਪਿੰਗਾ ਝੂਟਦੇ ਆ ਮਟਿਆਰਾਂ ਔਰ ਬੱਚੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਸੋ ਬੱਚੇ ਵੀ ਆਨੰਦ ਲੈ ਰਹੇ ਨੇ ਪਟਿਆਲਾ ਪਟਿਆਲਾ ਗਾਰਡਨ ਦਾ ਜੋ ਤੁਸੀਂ ਦੇਖ ਸਕਦੇ ਹੋ ਤੀਆਂ ਦਾ ਮੇਲਾ ਤੀਆਂ ਦਾ ਤਿਹਾਰ ਉਸ ਦੇ ਵਿੱਚ ਪਿੰਗਾ ਝੂਟਦੀਆਂ ਚਿਹਰੇ ਤੁਸੀਂ ਦੇਖ ਸਕਦੇ ਹੋ ਰੌਣਕ ਚਿਹਰਾ ਤੇ ਤੀਆਂ ਦੇ ਤਿਹਾੜ ਦੇ ਵਿੱਚ ਪੈਣਾ ਵੱਲੋਂ ਔਰ ਮਾਤਾ ਮਾਂ ਵੱਲੋਂ ਔਰ ਬੱਚਿਆਂ ਵੱਲੋਂ ਤੁਸੀਂ ਦੇਖ ਸਕਦੇ ਹੋ ਤੀਆਂ ਦੇ ਤਿਹਾੜ ਦੇ ਵਿੱਚ ਇੱਧਰ ਪਿੰਗਾ ਚੁੰਡੀਆਂ ਮੁਟਿਆਰਾਂ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ 12th ਗਾਰਡਨ ਦੇ ਆ ਜੋ ਤੁਸੀਂ ਦੇਖ ਸਕਦੇ ਹੋ ਤੀਆਂ ਦਾ ਤਿਹਾੜ ਚੱਲ ਰਿਹਾ ਸੋ ਵੀਰ ਨੂੰ ਕਮਾਂਗਾ ਅੱਗੇ ਤੋਂ ਤਸਵੀਰਾਂ ਵੀ ਦਿਖਾ ਦਿੱਤੀਆਂ ਜਾਣ ਜੋ ਖੁਸ਼ੀਆਂ ਭਰਿਆ ਮਾਹੌਲ ਸੋ ਚਿਹਰਿਆਂ ਦੇ ਕਿਦਾਂ ਕਿਦਾਂ ਲੱਗ ਰਿਹਾ ਹੈ ਅੰਟੀ ਜੀ ਕਿੰਦਾ ਕਿੰਦਾ ਲੱਗ ਰਿਹਾ ਮਾਹੌਲ ਪ੍ਰਾਨਾ ਜਿਆਦਾ ਆ ਰਿਹਾ ਕਿ ਨਹੀਂ ਆ ਰਿਹਾ ਜੀ ਦੇਖ ਸਕਦੇ ਦੇ ਵਿੱਚ ਲਾਈਵ ਤਸਵੀਰਾਂ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਮੈਡਮ ਰੋਜੀ ਸਾਰੀ ਜੀ ਖੜੇ ਨੇ ਸੋ ਉਹਨਾਂ ਦੇ ਨਾਲ ਪੈਣਾ ਵੀ ਖੜੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਰਾ ਨੂੰ ਕਹੂੰਗਾ ਲਾਈਵ ਤਸਵੀਰਾਂ ਦਿਖਾ ਦਿਓ ਸੋ ਚਿਹਰਿਆਂ ਦੇ ਉੱਪਰ ਰੌਣਕ ਦੇਖੋ ਰੌਣਕ ਪੈਣਾ ਦੇ ਉਹਨਾਂ ਦੇ ਪੈਣਾ ਦੇ ਮਾਤਾ ਦੇ ਚਿਹਰੇ ਦੇ ਉੱਪਰ ਰੌਣਕ ਤੁਸੀਂ ਦੇਖ ਸਕਦੇ ਹੋ ਕਿੰਨੇ ਖਿਲੇ ਚਿਹਰੇ ਆ ਨੇ ਸੋਤੀਆਂ ਦਾ ਤਿਹਾਰ ਸੋ ਜਿੰਨੇ ਚਾਵਾਂ ਨਾਲ ਸੋ ਇਧਰ ਆਂਟੀ ਜੀ ਆਂਟੀ ਜੀ ਨਾਲ ਵੀ ਗੱਲਬਾਤ ਕਰਾਵਾਂਗੇ ਤਿਹਾਰ ਬਹੁਤ ਪ੍ਰਸ਼ਾਸਨ ਨੇ ਬਹੁਤ ਅੱਛਾ ਉਪਰਾਲਾ ਕੀਤਾ ਸਾਰੀਆਂ ਫਰੈਂਡਸ ਨੂੰ ਮਿਲਾਉਂਦਾ ਸਾਰੀਆਂ ਲੇਡੀਜ਼ ਨੂੰ ਆਪਣੇ ਪੇਕੇ ਬੁਲਾਉਂਦਾ ਅੱਗੇ ਤੇ ਪਿੰਡਾਂ 'ਚ ਹੁੰਦਾ ਸੀਗਾ ਅਲੱਗ-ਅਲੱਗ ਹੁਣ ਸਾਰੇ ਇੱਕੋ ਥਾਂ ਇਕੱਤਰਿਤ ਹੋ ਕੇ ਮਨਾ ਰਹੇ ਤਿਹਾਰ ਬਹੁਤ lag reha asi thankful aan sarkar da denna acha karke sabnu ikattha karda ji dekh sakde ho apne chehra de upar raunak vi tusi aap dekh sakde ho haan ji haan ji bahut ਇੰਨਾ ਪੈਣਾ ਦੇ ਚਿਹਰੇ ਤੇ ਰੌਣਕ ਮੈਡਮ ਰੋਜੀ ਸਰੀ ਜੀ ਜੋ ਪਿੰਗਾ ਝੂਟ ਰਹੇ ਨੇ ਸੋ ਪਿੰਗਾ ਦੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਸੋ ਇਹ ਤਸਵੀਰਾਂ ਲਾਈਵ ਤਸਵੀਰਾਂ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿੱਥੇ ਪਿੰਗਾ ਝੂਟਣ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਮੈਡਮ ਗਰੁੱਪਿੰਗ ਦੇ ਵਿੱਚ ਆ ਜਾਓ ਪਲੀਜ਼ ਗਰੁੱਪਿੰਗ ਦੇ ਵਿੱਚ ਆ ਜਾਓ ਜੀ ਸੋ ਮੈਡਮ ਰੋਜੀ ਸਰੀ ਜੀ ਸੋ ਇਧਰ ਬੱਚਿਆਂ ਦੀਆਂ ਬੱਚੇ ਡਾਂਸ ਵੀ ਕਰ ਰਹੇ ਨੇ ਦੇਖੋ ਚਿਹਰੇ ਤੇ ਰੌਣਕ ਦੇਖੋ ਬੱਚਿਆਂ ਦੇ ਸੋ ਆਪਣੇ ਅੰਦਾਜ਼ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਸੋ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਮੇਰ ਨੂੰ ਕਹੂੰਗਾ ਤਸਵੀਰਾਂ ਵੀ ਦਿਖਾ ਦਿਓ ਇਧਰ ਬੱਚੇ ਵੀ ਪਿੰਗਾ ਝੂਟਦੇ ਸੋ ਉਧਰ ਫੰਕਸ਼ਨ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਲਾ ਤੀਆਂ ਦਾ ਬਾਗਬਾਨੀ ਵਿਭਾਗ 12 ਦਰੀ ਦੇ ਵਿੱਚ ਲਗਾਇਆ ਗਿਆ ਹੈ ਸੋ ਅਲੱਗ-ਅਲੱਗ ਅ ਰੋਜੀ ਸਰ कल्चर ਨਾਲ ਗੱਲਬਾਤ ਵੀ ਕਰਾਵਾਂਗੇ 12 ਅੰਦਰੀ ਕਿਉਂਕਿ ਜਦੋਂ ਬੱਚੇ ਇਸ ਤਰ੍ਹਾਂ ਦੇ ਪ੍ਰੋਗਰਾਮ ਮਨਾਉਂਦੇ ਨੇ ਆਪਣੀ ਕਲਚਰ ਨੂੰ ਯਾਦ ਰੱਖਦੇ ਨੇ ਆਦਰਵਾਇਜ਼ ਵੈਸਟਰਨਾਈਜ਼ ਹੋ ਰਹੇ ਸਾਰੇ ਬੱਚੇ ਜੀਨਸ ਪਾ ਰਹੇ ਹੋਰ ਚੀਜ਼ਾਂ ਕੱਟੂਕੱਟੀ ਸੀ ਬਹਾਰ ਨਹੀਂ ਪੰਜਾਬੀ ਸੂਟ ਪਰਾਉਂਦੇ ਉਹ ਟਿੱਕੇ ਐਂਡ ਜੋ ਵੀ ਪੰਜਾਬੀ ਕਲਚਰ ਐਂਡ ਐਸਜੀਐਮ ਮੈਡਮ ਸਾਡੇ ਵਿੱਚ ਆਈ ਆਈਡੀਸੀ ਮੈਡਮ ਸਾਡੇ ਵਿੱਚ ਆਏ ਨੇ ਅਸਿਸਟੈਂਟ ਕਮਿਸ਼ਨਰ ਜਨਰਲ ਸਾਡੇ ਵਿੱਚ ਆਈ ਸੀਗੇ ਜੀ ਜੀ ਅ ਡੀਸੀ ਵੀ ਆ ਜਾਣਾ ਸੀ ਬਟ ਉਹਨਾਂ ਦਾ ਕਿਤੇ ਹੋਰ ਪ੍ਰੋਗਰਾਮ ਆ ਗਿਆ ਉਹ ਇਸ ਕਰਕੇ ਨਹੀਂ ਆ पाए ਸੋ ਇਹ ਜਿਹੜੀਆਂ ਬਲੇਸਿੰਗਸ ਸਾਨੂੰ ਮਿਲਦੀਆਂ ਨੇ ਸਾਰੇ ਲੇਡੀਜ਼ ਆਫੀਸਰਸ ਐਂਡ ਸਾਰੇ ਰਾਇਲ ਪਟਿਆਲਾ 뮤지컬 ਫੈਮਿਲੀ ਦੇ ਕਰੋਕੇ ਸਿੰਗਰਸ ਔਰ ਜਿਹੜਾ ਬੱਚਿਆਂ ਦਾ ਪਿਆਰ ਹੈ ਐਕਸਪੈਕਟੇਸ਼ਨਸ ਤੋਂ ਵੱਧ ਬੱਚੇ ਇੱਥੇ ਆਏ ਨੇ بڑے বুੜੇ ਛੋਟੇ بڑے ਹਰ ਤਰ੍ਹਾਂ ਦੇ ਲੋਕ ਸੋ ਮਤਲਬ ਵੀਰ ਵੈਰੀ ਲੱਕੀ ਐਨਫ ਕੇਅਲ ਐਨੇ ਸਾਰੇ ਲੋਕ ਸਾਨੂੰ ਪਿਆਰ ਕਰਦੇ ਆਂ ਐਂਡ ਸਾਡੇ ਇੱਕ ਇੱਕ ਆਵਾਜ਼ ਤੇ ਹਾਜ਼ਰ ਹੁੰਦੇ ਆਂ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਆਇਆ ਜੀ ਅਸੀਂ ਬਹੁਤ ਇੰਜੋਏ ਕੀਤਾ ਜੀ ਇੰਜੋਏ ਕਰ ਹਾਂ ਤੁਸੀਂ ਦੇਖ ਸਕਦੇ ਹੋ ਚਿਹਰੇ ਤੇ ਸੋ ਉਹਨਾਂ ਰੌਣਕ ਦਾ ਰੌਣਕ ਰੌਣਕਾਂ ਬਹੁਤ ਸਾਰੇ ਨੇ ਬਹੁਤ ਮਤਲਬ ਸਾਰੀ ਏਜ਼ ਏਜ਼ ਗਰੁੱਪ ਦੀ ਲੇਡੀਜ਼ ਨੇ ਇੰਜੋਏ ਕੀਤਾ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਨੇ ਇੰਜੋਏ ਕੀਤਾ ਬਿਲਕੁਲ ਜੀ ਬਿਲਕੁਲ ਹਾਂਜੀ ਮੈਮ ਹਾਂਜੀ ਮੈਮ ਕੀ ਕਹਾਂ ਕਿ ਨਾਮ ਆਈ ਤੁਹਾਡਾ ਸੋਨਲ ਉਹਨਾਂ ਜੀ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਅੱਜ ਟੀਆ ਦਾ ਇਤਿਆਰ ਦੇ ਵਿੱਚ 빙ਾ ਚੂਟ ਰਹੇ ਸੀ ਬਹੁਤ ਅੱਛਾ ਲੱਗਿਆ ਬਹੁਤ ਪੁਰਾਣੀਆਂ ਯਾਦਾਂ ਤਾਜ਼ਾ ਦੀ ਜਨਰੇਸ਼ਨ ਜਿਹੜੀ ਉਹ ਭੁੱਲਦੀ ਜਾ ਰਹੀ ਹੈ ਪੁਰਾਣੇ ਕਲਚਰ ਨੂੰ ਪੰਜਾਬ ਦੇ ਨਾਲ ਅੱਜ ਦੇ ਟਾਈਮ 'ਚ ਸੋ ਐਸ ਪ੍ਰੋਗਰਾਮਸ ਹੋਣੇ ਚਾਹੀਦੇ ਤਾਂ ਪੰਜਾਬ ਦਾ ਦੇ ਦਿਲਾਚ ਲੋਕਾਂ ਨੂੰ ਮੀਨਿੰਗ ਹੀ ਨਹੀਂ ਪਤਾ ਕਿ ਆ ਕੀ ਹੈ ਇਹਦਾ ਆਪਣਾ ਵਿਰਾਸਤ ਸੀ ਆਪਣਾ ਸੱਭਿਆਚਾਰ ਸੀ ਦੇ ਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਅੱਜ ਸਾਰੀਆਂ ਮੁਟਿਆਰਾਂ ਤਿਆਰ ਹੋ ਕੇ ਆਈਆਂ ਐ ਸੱਚ-ਸੱਚ ਕੇ ਆਈਆਂ ਨੇ ਤੇ ਪੰਜਾਬੀ ਵਿਰਸਾ ਚੰਗਾ ਲੱਗ ਰਿਹਾ ਅੱਛਾ ਹਾਂਜੀ ਬਹੁਤ ਬਹੁਤ ਅੱਛਾ ਲੱਗ ਰਿਹਾ ਦੱਸ ਨਹੀਂ ਸਕਦੀ ਕਿ ਕੀ ਕਹਾਂ ਪੰਜਾਬੀ ਵਿਰਸੇ ਬਾਰੇ ਬਹੁਤ ਵਧੀਆ ਹਾਂਜੀ ਜੀ ਹਾਂਜੀ ਇਹ ਇਹ ਨਾਲ ਨਾਲ ਵੀ ਗੱਲ ਕਰਾਈ ਆ ਤੁਹਾਡੀ ਮਟਿਆਰਾਂ ਨਾਲ ਵੀ ਗੱਲ ਕਰਾਈ ਆ ਸੋ ਹੋਰ ਵੀ ਤੁਹਾਡੀ ਟੀਆਂ ਦੇ ਵਿੱਚ ਗੱਲ ਕਰਵਾਵਾਂ ਇਹ ਗੱਲਬਾਤ ਕਰਾਵਾਂਗੇ ਸੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਲੀਨ ਕੌਰ ਹੈ ਜਸਲੀਨ ਜੀ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੋ 12 ਤਰੀ ਵਿਭਾਗ ਪਟਿਆਲਾ ਦੇ ਵਿੱਚ ਤੁਸੀਂ ਟੀਆਂ ਦੇ ਤਿਹਾਰ ਬੈਠ ਕੇ ਆਏ ਹੋ ਤੋਂ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ बहुत अच्छा बहुत ज्यादा ਵਧੀਆ ਐਕਚੁਅਲੀ मैं ਪਿੰਡ ਤੋਂ ਬਿਲੋਂਗ ਕਰਦੀ ਆਂ ਸੋ ਇਦਾਂ ਦੀਆਂ ਚੀਜ਼ਾਂ ਪਿੰਡ 'ਚ ਤਕਰੀਬਨ ਦੇਖਣ ਨੂੰ ਮਿਲਦੀਆਂ ਨੇ ਪਰ ਪਿਛਲੇ ਕਾਫੀ ਟਾਈਮ ਤੋਂ ਗਾਇਬ ਹੁੰਦੀਆਂ ਜਾ ਰਹੀਆਂ ਨੇ और ਇੱਥੇ ਆ ਕੇ ਮੈਨੂੰ ਨਹੀਂ ਸੀ ਪਤਾ ਵੀ ਹਾਂ ਇਹ ਚੀਜ਼ ਮੈਨੂੰ ਦੁਬਾਰਾ ਦੇਖਣ ਨੂੰ ਮਿਲੂਗੀ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਬਹੁਤ ਜ਼ਿਆਦਾ ਵਧੀਆ ਪਿੰਗਾ ਵੀ ਛੁੱਟੀਆਂ ਤੁਹਾਨੂੰ ਪੁਰਾਣਾ ਹੈ ਪੁਰਾਣਾ ਵੀ ਯਾਦ ਆ ਗਿਆ ਹੁਣਾਂ ਟਾਈਮ ਹਾਂਜੀ ਸਹੀ ਗੱਲ ਹੈ ਮੈਂ ਪਹਿਲਾਂ ਹੀ ਕਹਿ कि ਕਿ ਪਹਿਲਾਂ ਦੇ ਟਾਈਮ ਚ ਚੀਜ਼ਾਂ ਬਹੁਤ ਹੋਰ ਭਾਈ ਸੱਜੀ ਦਾ ਸਾਸ਼ਕ ਜੋਰਾਵਰ ਸਿੰਘ ਜੋਰਾਵਰ ਜੀ ਕਿੰਨਾ ਲੱਗ ਰਿਹਾ ਤਾਂ ਤੁਸੀਂ ਮਾਹੌਲ ਦੇਖ ਰਹੇ ਹੋ ਸੋ ਇਹ ਪੈਣਾ ਕੀ ਆ ਮਟਿਆਰਾ ਸੋਚ ਚੋਟੀਆਂ ਦੇ ਧਿਆਰ ਦੇ ਵਿੱਚ ਬਹੁਤ ਤੀਆਂ ਦੇ ਤਿਹਾੜੀ ਦੇ ਦੇ 12th ਗਾਰਡਨ ਦੇ ਵਿੱਚ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਮੈਸੇਜ ਮੈਨੇ ਆਰਸ ਤੱਕ ਆਜ ਸੇ ਪਹਿਲੇ ਕਭੀ ਐਸਾ ਤਿਹਾੜੀ ਦੇਖਾ ਬਹੁਤ ਅੱਛਾ ਸੋ ਤੁਸੀਂ ਲੇ ਲਈਏ ਮੈਂਨੇ ਕਿਸ ਤਰ੍ਹਾਂ ਸੋ ਇਧਰ ਤੁਹਾਡੀ ਚੰਡੀਗੜ੍ਹ ਤੋਂ ਆਏ ਸੀ ਮੈਡਮ ਇਹਨਾਂ ਨਾਲ ਵੀ ਗੱਲਬਾਤ ਕਰਾਈਆ ਸੋ ਗੱਲਬਾਤ ਤੁਹਾਡੀ ਹੋਰ ਵੀ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਆ ਗੱਲਬਾਤ ਕਰਾ ਦਾਂਗੇ ਸੋ ਤੁਹਾਡੀ ਹਾਂਜੀ ਮੈਡਮ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸੁਖਵੀਰ ਕੌਰ ਹਾਂਜੀ ਸੁਖਵੀਰ ਕੌਰ ਹਾਂਜੀ ਮੈਨੂੰ ਕਿਸ ਤਰ੍ਹਾਂ ਲੱਗ ਦਿੱਤੀ ਬਹੁਤ ਅੱਛਾ ਲੱਗਿਆ ਫਸਟ ਕੈਪਟਨ ਕੀਤਾ ਜੀ ਸੋ ਕਿਹੜੀ ਜਗ੍ਹਾ ਤੋਂ ਮੈਂ ਵੈਸੇ ਲੁਧਿਆਣੇ ਤੋਂ ਮੇਰੀ ਜਪਟਿਆਲੇ ਆ ਅੱਛਾ ਵੀ ਆਪਣਾ ਕਲਚਰ ਜੋ ਕਲਚਰ ਵਿਰਸਾ ਜੋ ਪੰਜਾਬੀ ਸੂਟ ਪਹਿਰਾਵਾ ਜੁੱਤੀ ਸੋ ਤੁਸੀਂ ਦੇਖ ਸਕਦੇ ਹੋ ਮਟਿਆਰਾਂ ਨੇ ਪਾਈ ਹੋਈ ਆ ਲੇਡੀਜ਼ ਨੇ ਪਾਈ ਹੋਈ ਆ ਤੁਸੀਂ ਵੀ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੱਗ ਰਿਹਾ ਜਿਵੇਂ ਆਪਾਂ ਵੈਸਟਰਨ ਦੇ ਵਿੱਚ ਸ਼ਿਫਟ ਹੁੰਦੇ ਜਾ ਬਿਲਕੁਲ ਹੋਣਾ ਚਾਹੀਦਾ ਪੰਜਾਬੀ ਪਹਿਰਾਵਾ ਪੰਜਾਬੀ ਲੁੱਕ ਪੰਜਾਬੀ ਕਲਚਰ ਲੇਡੀ ਨੂੰ ਅਪਣਾਉਣਾ ਚਾਹੀਦਾ ਜੀ ਮੈਮ ਕੀ ਕਹਿਣਾ ਕੀ ਨਾਮ ਆ ਜ ਤੁਹਾਡਾ ਜੀ ਮਮਤਾ ਬਰਮਾ ਜੀ ਹਾਂ ਜੀ ਮਮਤਾ ਜੀ ਕੀ ਕਹਿਣਾ ਜਾਓਗੇ ਕਿਸ ਪੰਜਾਬੀ ਕਲਚਰ ਨੂੰ ਜਿਵੇਂ ਯਾਦ ਕਰਦੇ ਆਪਾਂ ਉਹ ਚੀਜ਼ ਆ ਜਾਂਦੀ ਹੈ ਬੰਦਾ ਬੜਾ ਪੁਰਾਣਾ ਕਲਚਰ ਨਹੀਂ ਭੁੱਲਦਾ ਜੀ ਤੇ ਪੁਰਾਣੇ ਜੋ ਕਲਚਰ ਜਿਵੇਂ ਪੂਰੇ ਹੁੰਦੇ ਸੀ ਖੀ ਹੁੰਦੀ ਸੀ ਉਹ ਵਿੱਚ ਜਾਂ ਦੇਖਣ ਨੂੰ ਮਿਲਦੀ ਕਿਉਂਕਿ ਪੀਜ਼ੇ ਹੀ ਚੱਲਦੇ ਨੇ ਤਾਂ ਕਿਤੇ ਨਾ ਕਿਤੇ ਆਪਾਂ ਪੁਰਾਣੀ ਆਪਣੀ ਜਿਹੜੀ ਆ ਜੀ ਬਹੁਤ ਦੇ ਵਿਚਾਰ ਬਹੁਤ ਵਧੀਆ ਮੇਲਾ ਲੱਗਿਆ ਹੋਇਆ ਸਾਰਿਆਂ ਨੂੰ ਪਸੰਦ ਆਇਆ ਮਨੋਰੰਜਨ ਬਹੁਤ ਚੰਗਾ ਸਮੇ ਸਮੇ ਤੇ ਲਗਨੇ ਚਾਹੀਦੇ ਜਾਨ ਪਹਿਚਾਨ ਹੋਏਗੀ ਆਪਣੇ ਪੰਜਾਬ ਬਾਰੇ ਪਤਾ ਪਤਾ ਲੱਗੇਗਾ ਤੇ ਮਤਲਬ ਬਹੁਤ ਅੱਛਾ ਕਰ ਰਹੀ ਹੈ ਸਰਕਾਰ ਜੋ ਸਾਰਿਆਂ ਨੇ ਪਾਏ ਵੇ ਸੋ ਇਹ ਕਲਚਰ ਕਿਤੇ ਨਾ ਕਿਤੇ ਆਪਣਾ ਮਤਲਬ ਕਿ ਜਿੰਦਾ ਰੱਖਿਆ ਆਇਆ ਮਤਲਬ ਆਪਣਾ ਕਲਚਰ ਹੀ ਤੋ ਯਾਰਾਂ ਨੇ ਜਿੰਦਾ ਰੱਖਿਆ ਆਇਆ ਤਾਂ ਹੀ ਸਾਰੇ ਆ ਕੇ ਆ ਰੱਖਿਓਏ ਨੇ ਤਿਆਰੀਆਂ ਤੇ ਹੋ ਰੱਖਿਓ ਨੇ ਅੱਛਾ ਲੱਗ ਰਿਹਾ ਮਤਲਬ ਹਾਂਜੀ ਸੋ ਬਹੁਤ ਵਧੀਆ ਲੱਗਿਆ ਲੱਗਿਆ ਰੌਣਕ ਮੇਲਾ ਵਧੀਆ ਲਗਾਣੇ ਚਾਹੀਦੇ ਐ ਆ ਕਿ ਜਾਂ ਮਤਲਬ ਜਾਂ ਸਰਕਾਰਾਂ ਇਹ ਪੈਸੇ ਨੇ ਨਹੀਂ ਨਹੀਂ ਲਗਾਣੇ ਚਾਹੀਦੇ ਵਦਿਆ ਬੱਚੇ ਵੀ ਇੰਜੁਆਏ ਕਰਦੇ ਆ ਬਡੇ ਵੀ ਸੋ ਇਧਰ ਇਹਨਾਂ ਨਾਲ ਵੀ ਗੱਲਬਾਤ ਕਰਾਈ ਆ ਸੋ ਤੀਆਂ ਦੇ ਤਿਹਾਰ ਦੇ ਵਿੱਚ ਆਂਟੀ ਜੀ ਆ ਦੇਖੋ ਆਂਟੀ ਜੀ ਆਪਣਾ ਤੀਆਂ ਦੇ ਤਿਹਾਰ ਦੇ ਵਿੱਚ पिंगा छूट रहे ने पिंग छूट रहे ने सो भाई लाइव तस्वीरें अच्छी काल जी अच्छी काल जी हां जी की नाम है जी तोड़ा जी मेरा वीना मंगला असि पूरन बाल निकेतन ਉਹ ਮੈਡਮ ਈਆਂ ਦੇ ਤਿਹਾੜ ਦੇ ਵਿੱਚ ਕਿਸ ਤਰ੍ਹਾਂ ਬੱਚੇ ਦੇਖੋ ਇੰਜੋਏ ਕਰ ਰਹੇ ਨੇ ਮਟਿਆਰਾ ਪੰਜਾਬੀ ਕਲਚਰ ਤਿਹਾੜ ਦਾ ਤੋ ਆ ਸਾਰੀ ਨਈ ਬੱਚਿਆਂ ਨੇ ਖੂਬ ਇੰਜੋਏ ਕੀਤਾ ਟਿੱਕੀਆਂ ਖਾਈਆਂ ਪੱਖੀਆਂ ਦੇਖੀਆਂ ਚੁੱਲ੍ਹੇ ਲਿੱਤੇ ਬਹੁਤ ਅੱਛਾ ਲੱਗਿਆ ਅਸੀਂ ਅਸੀਂ ਇਹ ਚਾਹਨੇ ਹਾਂ ਵੀ ਇਹਨੂੰ ਹੋਰ ਅੱਛੀ ਤਰ੍ਹਾਂ ਇਹਦਾ ਉਪਰਾਲਾ ਕੀਤਾ ਜਾਇਆ ਹੈ ਵੀ ਨਾਲ ਜੁੜਨ ਤੇ ਲੋਕਨ ਸੋ ਨਾਲ ਉਰਮਲਪੂਰੀ ਜੀ ਜੋ ਉਹਨਾਂ ਸੋ ਉਹਨਾਂ ਤੋਂ ਪੁੱਛਾਂਗੇ ਜੋਤੀਆਂ ਦਾ ਤਿਹਾੜੀਆਂ ਦੇ ਤਿਹਾੜ ਦੇ ਵਿੱਚ ਸੋ ਮੈਡਮ ਸਤਿ ਸ੍ਰੀ ਅਕਾਲ ਜੀ ਪੰਜਾਬ ਟੀਵੀ ਖਬਰ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਸੋ ਕੀ ਕਹਿਣਾ ਚਾਹੋਗੇ ਤਿਹਾੜੀਆਂ ਦੇ ਸਤਿ ਸ੍ਰੀ ਅਕਾਲ ਜੀ। ਤਿਹਾੜੀਆਂ ਦਾ ਤਿਹਾੜ ਹੀ ਜਿਹੜਾ ਤਿਹਾੜ ਹੈ। ਜਿਹੜਾ ਸਾਵਣ ਦੇ ਮਹੀਨੇ ਵਿੱਚ ਆਉਂਦਾ ਤੇ ਸਾਰੀਆਂ ਕੁੜੀਆਂ ਨੂਆਂ ਧੀਆਂ ਪੈਣਾ ਮਿਲ ਕੇ ਮਨਾਉਂਦੀਆਂ ਨੇ ਇਹ ਤਿਹਾਰ ਵਿੱਚ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਸੰਧਾਰੇ ਦੇ ਕੇ ਤੋਰੇ ਜਾਂਦੇ ਨੇ ਜਿਹੜੀਆਂ ਧੀਆਂ ਨਹੀਂ ਆ ਸਕਦੀਆਂ ਬਾਇ ਕੋਈ ਨਾ ਕੋਈ ਸਹਰਿਆਂ 'ਚ ਕੰਮ ਹੁੰਦਾ ਫਿਰ ਉਹਨਾਂ ਦੇ ਵੀਰ ਉਹਨਾਂ ਵਾਸਤੇ ਸੰਧਾਰੇ ਲੈ ਕੇ ਜਾਂਦੇ ਨੇ ਤੇ ਉੱਥੇ ਉਹ ਵੀ ਉਹਨਾਂ ਵਾਸਤੇ ਕੁਛ ਨਾ ਕੁਛ ਅਹ ਸੁੰਧਾਰੇ ਵਿੱਚ ਦੇਖੇ ਆਂਦੇ ਨੇ ਸ਼ਗਨ ਦੇਖੇ ਆਂਦੇ ਨੇ ਸੋ ਇੱਥੇ ਅਸੀਂ ਮੈਂ ਤਾਂ ਆਪਣੇ ਅਨਾਥਾਸ਼ਰਮ ਦੇ ਬੱਚਿਆਂ ਨੂੰ ਲੈ ਕੇ ਆਈ ਆਂ ਸੇ ਤੁਹਾਡੇ ਸਾਹਮਣੇ 30 40 ਬੱਚੇ ਨੇ ਜਿਹੜੇ ਕਿ ਬਹੁਤ ਇੰਜੋਏ ਕਰ ਰਹੇ ਨੇ ਇਹਨਾਂ ਨੇ ਇੱਥੇ ਸਟੇਜ ਤੇ ਗਿੱਧਾ ਵੀ ਪਾਇਆ ਡਾਂਸ ਵੀ ਕੀਤਾ ਗਾਣੇ ਵੀ ਗਾਏ ਤੇ ਤੁਹਾਡੇ ਸਾਹਮਣੇ ਪਿੰਗਾ ਵੀ ਝੂਟ ਰਹੇ ਨੇ ਬਹੁਤ ਇੰਜੋਏ ਕੀਤਾ ਬਹੁਤ ਮਜ਼ਾ ਕੀਤਾ ਤੇ ਹਲੇ ਘਰ ਜਾਣਾ ਨਹੀਂ ਚਾਹੁੰਦੇ ਇਹਨਾਂ ਦਾ ਦਿਲ ਹੈ ਕਿ ਮੈਡਮ ਮੈਡਮ ਮੈਂ ਤੁਹਾਨੂੰ ਦੇਖ ਰਹੀ ਸੀ ਤੋਂ ਮਹਿਸੂਸ ਹੋ ਰਿਹਾ ਸੀਗਾ ਤੁਸੀਂ ਵੀ ਪੂਰ ਐਨਜੋਏ ਕਰ ਰਹੇ ਸੀਗੇ ਤਾਂ ਕਰ ਰਹੀ ਸੀ ਪਰ ਜਿਹੜੀ ਮੇਰੇ ਬੱਚਿਆਂ ਦੇ ਫੇਸ ਤੇ ਖੁਸ਼ੀ ਸੀ ਮੈਂ ਉਸ ਖੁਸ਼ੀ ਨੂੰ ਜ਼ਿਆਦਾ ਐਨਜੋਏ ਕਰ ਰਹੀ ਸੀ ਉਹ ਜਦ ਇਹ ਮੈਂ ਆਪਣੇ ਬੱਚਿਆਂ ਨੂੰ ਦੇਖਦੀ ਆਂ ਏ ਮੇਰੇ ਬੱਚਿਆਂ ਵਾ ਮੇਰੀਆਂ ਬੇਟੀਆਂ ਨੇ ਇਹ 30 ਬੇਟੀਆਂ ਆਪੇ ਖਿਲ ਮੇਰਾ ਚਿਹਰਾ ਖਿਲ ਜਾਂਦਾ ਤੇ ਮੇਰੀਆਂ ਭਾਵਨਾਵਾਂ ਜਿਹੜੀਆਂ ਅੰਦਰ ਨੇ ਨੇ ਬਹੁਤ ਛੋਟੀ ਕੁੜੀਆ ਕਰ ਰਹੇ ਉੱਚੀ ਬੋਲੋ ਬੋਲ ਮੂੰਹ ਤੋਂ ਕਿਸ ਤਰ੍ਹਾਂ ਕਿਸ ਤਰ੍ਹਾਂ ਸੋ ਬੱਚੇ ਬੱਚਿਆਂ ਦੇ ਚਿਹਰੇ ਤੋਂ ਵੀ ਲੱਗ ਰਿਹਾ ਹੰਜੀ ਰਾਜੇ ਕੀ ਨਾਮ ਆ ਤੁਹਾਡਾ ਕਿਰਨ ਕਿਰਨ ਰਾਜੇ ਤੁਸੀਂ ਪਿੰਗ ਪਿੱਡਾ ਚੁੜ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚਿਹਰੇ ਚਿਹਰਿਆਂ ਦੇ ਉੱਪਰੋਂ ਹੀ ਪਤਾ ਲੱਗ ਰਿਹਾ ਵੀ ਕਿੰਨਾ ਕਿਸ ਤਰ੍ਹਾਂ ਜੋ ਕਿਤਨਾ ਜ਼ਿੰਦਗੀ ਦੇ ਵਿੱਚ ਸਟੈਥ ਕਿੰਨਾ ਚੱਲ ਰਿਹਾ ਸੋ ਤੀਆਂ ਦੇ ਥਿਆਰ ਦੇ ਵਿੱਚ ਇਹਨਾਂ ਤੀਆਂ ਇਹਨਾਂ ਬੱਚਿਆਂ ਇਹਨਾਂ ਪੈਣਾ ਇਹਨਾਂ ਬਜ਼ੁਰਗ ਮਾਤਾਵਾਂ ਦੇ ਚਿਹਰਿਆਂ ਦੇ ਉੱਪਰ ਮਹਿਸੂਸ ਹੋ ਰਿਹਾ ਤੁਸੀਂ ਸੋ ਇੱਧਰ ਮੈਡਮ ਮੈਡਮ ਵੀ ਖੁਸ਼ੀ ਦੇ ਵਿੱਚ ਪਿੰਗਾ ਝੁੱਟ ਰਹੇ ਨੇ ਮੈਡਮ ਨੇ ਪਿੰਗ ਪੂਰੀ ਉੱਪਰ ਚੜਾਤੀ ਹੈ ਮੈਡਮ ਦੇ ਚਿਹਰੇ ਤੇ ਉੱਪਰ ਰੌਣਕ ਰੌਣਕ ਤੁਸੀਂ ਦੇਖ ਸਕਦੇ ਹੋ ਤੀਆਂ ਦੇ ਥਿਆਰ ਦੇ ਵਿੱਚ ਪਟਿਆਲਾ ਦੇ 12 ਦਰੀ ਗਾਰਡਨ ਦੀਆਂ ਇਹ ਲਾਈਵ ਤਸਵੀਰਾਂ ਆਪ ਜੀ ਨੂੰ ਦਿਖਾ ਰਹੇ ਆ। ਸੋ ਤੁਸੀਂ ਚਿਹਰੇ ਦੇ ਉੱਪਰ ਰੌਣਕ ਤੋਂ ਹੀ ਪਤਾ ਲੱਗ ਜੀ ਜੋ ਤੁਸੀਂ ਦੇਖ ਰਹੇ ਸੀਗੇ ਤੁਸੀਂ ਪੀਂਗ ਦਾ ਹਾਲ ਵੀ ਬਹੁਤ ਉੱਚੀ ਚੜ੍ਹਾਈ ਸੀਗੀ ਸੋ ਤੀਆਂ ਦੇ ਤਿਹਾੜ ਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਪਿੰਡਾਂ ਦੇ ਵੜੀਆਂ ਧੀਆਂ ਲੱਗਦੀਆਂ ਸੀ ਇੰਗਰ। ਤੋਂ ਤੁਹਾਨੂੰ ਲੱਗਦਾ ਜਿਵੇਂ ਜੋ ਪੁਰਾਣਾ ਵਿਰਸਾ ਆਪਣਾ ਪੰਜਾਬ ਦੀ ਸੱਭਿਆਚਾਰ ਕਿਤਨਾ ਕਿਤੇ ਹਲੋਪੁੰਦਾ ਜਾ ਰਿਹਾ ਸੋ ਤੇ ਜਿਵੇਂ ਸਾਲ ਬਾਦ ਲਗਾਇਆ ਜਾਂਦਾ ਸੋ ਸਰਕਾਰਾਂ ਨੂੰ ਪ੍ਰਾਲਾ ਕਰਨ ਦੀ ਲੋੜ ਹਾਂਜੀ ਹਾਂਜੀ ਜ਼ਰੂਰ ਇਹ ਤਾਂ ਹੀ ਚਾਹੀਦਾ ਵੀ ਅੱਗੇ ਵੀ ਜਨਰੇਸ਼ਨ ਨੂੰ ਆਪਣਾ ਵਿਰਸਾ ਸੰਭਕਿਆ ਇਹ ਕਹਿਨੀ ਹੈ ਸਰਕਾਰਾਂ ਨੇ ਚਾਹੀਦਾ। ਕਹਿੰਦੇ ਰਾਜੇ ਕੀ ਕਹੋਗੇ ਤੁਸੀਂ ਕੀ ਨਾਮ ਤੁਹਾਡਾ ਰਵਨੀਤ ਝੂਟੇ ਲੈ ਪਿੰਗ ਤੇ ਕੀ ਗੱਲ ਮਾਰੀ ਨਹੀਂ ਆ ਰਹੀ ਪੀੜੇ ਬਹੁਤ ਆ ਲੈਣੇ ਪੈਂਦੇ ਨੇ ਅੱਗੇ ਜਾ ਕੇ ਸੋ ਚਿਹਰਿਆਂ ਦੇ ਉੱਪਰ ਰੌਣਕ ਤੋਂ ਪਤਾ ਲੱਗ ਰਿਹਾ ਉਹ ਕਿਸ ਤਰ੍ਹਾਂ ਦਾ ਮਾਹੌਲ ਆ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਸੰਗਿਆ ਨਾਲ ਮੁਟਿਆਰਾਂ ਆਂਟੀ ਬਜ਼ੁਰਗ ਪੈਣਾ ਸਾਡੇ ਨਾਲ ਮੌਜੂਦ ਨੇ ਸੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੇਰਾ ਮਿਸੇ ਸੁਰੇਂਦਰ ਆਲੂ ਵਾਲੀਆ ਹੈ ਸਾਵਣਨ ਸੁਸਾਇਟੀ ਦੇ ਵਾਈਸ ਬਰਾਦਰੀ ਗਾਰਡਨ ਰਿਸਟ੍ਰਕਤੀਆਂ ਦੇ ਧਿਆਰ ਦੇ ਵਿੱਚ ਤੁਸੀਂ ਪਹੁੰਚੇ ਹੋ ਦੇਖੋ ਖੁਸ਼ੀਆਂ ਦਾ ਮਾਹੌਲ ਹੈ ਚਿਹਰੇ ਤੇ ਮਹੀਨਾ ਹੈਗਾ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਤੇ ਤੀਆਂ ਹੀ ਇੱਥੇ ਹੋਈਆਂ ਨੇ ਸਾਰਿਆਂ ਨੇ ਫੁਲਕਾਰੀਆਂ ਪਾਈਆਂ ਹੋਈਆਂ ਨੇ ਗਿੱਧਾ ਬੋਲੀਆਂ ਟੱਪੇ ਕਰ ਰਹੇ ਨੇ ਗਾਣੇ ਚੁੱਲ੍ਹੇ ਸਾਰੇ ਖੀਰ ਪੂੜੇ ਖਾ ਰਹੇ ਨੇ ਸਾਰੇ ਬਹੁਤ ਇੰਜੋਏ ਕਰ ਰਹੇ ਨੇ ਥੈਂਕ ਯੂ ਤੋਂ ਇਨਾ ਪੈਣਾ ਵੱਲੋਂ ਇਨਾ ਵੱਲੋਂ ਮਟਿਆਰਾਂ ਵੱਲੋਂ ਜੋ ਪੁਲਕਾਰੀਆਂ ਦੇ ਰੂਪ ਵਿੱਚ ਪੰਜਾਬੀ ਸੂਟ ਪੰਜਾਬੀ ਫਿਰਸੇ ਨੂੰ ਦਰਸਾਇਆ ਗਿਆ ਦੇ ਵਿੱਚ ਤੁਹਾਡਾ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੁਰਸ਼ਿੰਦਰ ਕਵਾਰਾ ਜੀ ਮੇਰਾ ਨਾਮ ਮੈਨੂੰ ਕਿਹੜੀ ਜਗ੍ਹਾ ਤੋਂ ਅਨੰਦ ਬੀ ਪਟਿਆਲਾ ਤੋਂ ਹਾਂ ਜੀ ਅਸੀਂ ਕੀ ਕਹਿਣਾ ਚਾਹੋਗੇ ਜੋਤੀਆਂ ਦੇ ਤੀਜ ਦਾ ਤਿਉਹਾਰ ਜਿਹੜਾ ਹੈਗਾ ਪੰਜਾਬ ਦਾ ਬਹੁਤ ਹੀ ਹਰਮਨ ਪਿਆਰਾ ਤਿਉਹਾਰ ਹੈਗਾ ਇਸ ਦਿਨ ਲੜਮਟਿਆਰਾ ਸਾਡੀਆਂ ਜੜੀਆਂ ਹੈਗੀਆਂ ਤਿਆਰ ਹੋ ਕੇ ਪੰਜਾਬੀ ਤੇ ਇਹ ਮਤਲਬ ਜੜੀਆਂ ਮੈਰਿਡ ਕੁੜੀਆਂ ਹੁੰਦੀਆਂ ਨੇਗੀਆਂ ਪੇਕੇ ਘਰ ਤੋਂ ਸਾਰੇ ਘਰ ਆਉਂਦੀਆਂ ਨੇਗੀਆਂ ਤੇ ਉੱਥੇ ਇਹ ਹਫਤਾ ਜਿਹੜਾ ਹੈਗਾ ਤੀਜ ਮਨਾਇਆ ਜਾਂਦਾ ਤੁਹਾਨੂੰ ਤੁਸੀਂ ਜਿਸ ਤਰ੍ਹਾਂ ਦੇ ਵਿੱਚ ਪਹੁੰਚੇ ਹੋ 12 ਗਾਰਡਨ ਦੇ ਵਿੱਚ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਹਾਨੂੰ ਕਿਸ ਤਰ੍ਹਾਂ ਬਹੁਤ ਵਧੀਆ ਲੱਗਿਆ ਜੀ ਬਹੁਤ ਸੋਹਣਾ ਲੱਗਿਆ ਆਪ ਜੀ ਨੇ ਪਿੰਗਾ ਵੀ ਛੁੱਟੀਆਂ ਨੇ ਸੋ ਤੁਹਾਨੂੰ ਪੁਰਾਣਾ ਕਲਚਰ ਪੁਰਾਣਾ ਵਿਰਸਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਉਪਰਾਲਾ ਲਗਾ ਇਹ ਇੱਥੇ ਹੋਣਾ ਚਾਹੀਦਾ ਹੈਗਾ ਬੱਚਿਆਂ ਲਈ ਬੱਚਿਆਂ ਨੂੰ ਨੌਲੇਜ ਮਿਲਦੀ ਹੈਗੀ ਅੱਜ ਕੱਲ ਦੇ ਬੱਚੇ ਤਾਂ ਮਤਲਬ ਕਲਚਰ ਨਾਲੋਂ ਟੁੱਟੇ ਪਏ ਨੇ ਬਿਲਕੁਲੀ ਸੋ ਜਿੱਤੇਗਾ ਆਪਾਂ ਲੱਗਦਾ ਆਪਾਂ ਨੂੰ ਵਿਰਸਾ ਆਪਣਾ ਵਿਰਸਾ ਕੈਮਰੇ ਨਾਲ ਬਿਲਕੁਲ ਜੀ ਪੰਜਾਬੀ ਕਲਚਰ ਨੂੰ ਸੰਭਾਲਣ ਦੇ ਬਹੁਤ ਲੋੜ ਹੈ ਅੱਜ ਕੱਲ ਅਸੀਂ ਵੀ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਆਪਣੀਆਂ ਬੱਚੀਆਂ ਨੂੰ ਕਰਵਾ ਕੇ ਲੈ ਕੇ ਆਏ ਸੀਗੇ ਸੋ ਇਹ ਆ ਜੀ ਪਟਿਆਲੇ ਤੋਂ ਤ੍ਰਿਪੜੀ ਤੋਂ ਸੋ ਕਿਸ ਤਰ੍ਹਾਂ ਲੱਗ ਬਹੁਤ ਵਧੀਆ ਲੱਗ ਗਿਆ ਸਾਨੂੰ ਤੇ ਆਪਾਂ ਆਪਣੇ ਜਿਹੜੇ ਕਲਚਰ ਨੂੰ ਹੋਰ ਅੱਗੇ ਲੈ ਕੇ ਜਾਈਏ ਆਪਣੇ ਪ ਇਹ ਤੇ ਵਜਤ ਸਾਨੂੰ ਐਵੇਂ ਹੀ ਵਧੀਆ ਟੰਗਣਾ ਮਣਾਉਣੇ ਚਾਹਦੇ ਵੀ ਗੱਲਬਾਤ ਦੇ ਤਿਹਾਰ ਬਹੁਤ ਵਧੀਆ ਮਜ਼ਾ ਆ ਰਿਹਾ ਹੈ ਪੰਜਾਬੀ ਸੱਭਿਆਚਾਰ ਨੂੰ ਦੁਬਾਰਾ ਮੁੜ ਦੇਖ ਰਹੇ ਹਾਂ ਕਿ ਭਾਈ ਕਿਵੇਂ ਮਨਾਇਆ ਹੁੰਦਾ ਹੈ ਹਰ ਸਾਲ ਅਸੀਂ ਆਨੇ ਹਾਂ ਤੀਜ ਦਾ ਤੇ ਬਾਰਾਂਦਰੀ ਚ ਲੱਗਦਾ ਹੁੰਦਾ ਹੈ ਤੇ ਬਹੁਤ ਮਜ਼ਾ ਆ ਰਿਹਾ ਤੇ ਸਾਨੂੰ ਸਾਮ ਸੰਭਾਲ ਕਰਨੀ ਚਾਹੀਦੀ ਆਪਣੇ ਜੋ ਅੱਛਾ ਲੱਗ ਰਿਹਾ ਜੋ ਪੰਜਾਬੀ ਸੂਟ ਪੰਜਾਬੀ ਪੁਲਕਾਰੀ ਬਿਰਸਾ ਪਾਇਆ ਹੋਇਆ ਸੋ ਸੋ ਤੁਹਾਨੂੰ ਅੱਛਾ ਲੱਗਦਾ ਬਿਲਕੁਲ ਪੰਜਾਬੀ ਕਲਚਰ ਸਭ ਤੋਂ ਵੱਧ ਵਧੀਆ ਹੈ ਵੱਕੇ ਮਤਲਬ ਇੱਕ ਜਦੋਂ ਪਾਨੇ ਤੇ ਰੌਂਗਟੇ ਖੜੇ ਹੋ ਜਾਂਦੇ ਐ ਇਹ ਹੀ ਕੋਜੀ ਫੀਲਿੰਗ ਐ ਤੇ ਫੀਲਿੰਗ ਆ ਨਾ ਹੀ ਪਏਗਾ ਤੇ ਇਹ ਕੋਮਨ ਦੀ ਕਰਨੀ ਪੈ ਚਾਹੀਦੀ ਸਾਨੂੰ ਆਪਣੇ ਕਲਚਰ ਦੀ ਆਪਣੇ ਹੈਰੀਟੇਜ ਦੀ ਜੋ ਕਿ ਹੁਣ ਲੁਪਤ ਹੁੰਦਾ ਜਾ ਰਿਹਾ ਕਿਧਰੇ ਨਾ ਕਿਧਰੇ ਹੋਰ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਸਤੀਕਾਲ ਜੀ ਕੀ ਸਤੀਕਾਲ ਜੀ ਮੇਰਾ ਨਾਮ ਜਸਵਿੰਦਰ ਕੌਰ ਐ ਕਿਹੜੀ ਜਗ੍ਹਾ ਤੋਂ वाले तू हां जी हां जी ਮੈਨੂੰ ਕਿਸ ਤਰ੍ਹਾਂ ਲੱਗਦਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਡਾਂਸ ਕਰਨ ਦਾ ਬੇਕਅਪ ਕਰਨ ਦਾ ਮੈਂ ਤਾਂ ਤੀਆਂ ਦਾ ਤਿਉਹਾਰ ਦਾ ਚਾ ਚੜਿਆ ਰਹਿੰਦਾ ਹੈ ਜੀ ਵੇਟ ਵੀ ਮੈਂ ਕਰਦੀ ਆਂ ਸਾਲ ਬਾਦ ਦੀ ਵੀ ਤੀਆਂ ਦਾ ਤਿਉਹਾਰ ਆਵੇ ਤੁਸੀਂ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਵੀ ਮੈਨੂੰ ਤਾਂ ਬਹੁਤ ਹੀ ਵਧੀਆ ਲੱਗਾ ਜੀ ਜਿੰਨਾਂ ਬਾਕੀ ਕਰਾਇਆ ਫੰਕਸ਼ਨ ਉਹਨਾਂ ਲਈ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਦੀਆ ਮਾਰ ਨੂੰ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀ ਪ੍ਰਾਲੇ ਕਰਾਣੀ ਚਾਹੀਦੀ ਨੇ ਹਾਂਜੀ ਹਾਂਜੀ ਕਰਾਣੀ ਚਾਹੀਦੀ ਨੇ ਬਿਲਕੁਲ ਵੀਰ ਨੂੰ ਕਹੂੰਗਾ ਸਹਿਯੋਗੀ ਨੂੰ ਕੈਮਰਾ ਕਮਾ ਕੇ ਦਿਖਾ ਵੀ ਦੇਣਾ ਸੋ ਪੈਣਾ ਮਟਿਆਰਾਂ ਦੇ ਚਿਹਰੇ ਦੇ ਉੱਪਰ ਸੋ ਦੀਆਂ ਦਾ ਤਿਹਾਰ ਕਲਚਰ ਪ੍ਰੋਗਰਾਮ ਸੋ ਪੰਜਾਬੀ ਵਿਰਸੇ ਨੂੰ ਕਿਤਨਾ ਕਿਤੇ ਪ੍ਰਮੋਟ ਕੀਤਾ ਜਾ ਰਿਹਾ ਤੁਹਾਨੂੰ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਸੀਗੇ ਲੋਪੇ ਭਾਈ ਤੁਸੀਂ